ਅਸੀਂ ਤੋਂ ਪਾ ਵਿੱਚ ਕੰਮ ਕਰਕੇ ਵੀ ਤੇਰੇ ਸਾਰੇ ਲਾੜ ਲਡਾਉਂਦੇ ਰਹੇ ਤਿੱਥੋਂ ਏਸੀਆਂ ਵਿੱਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਵਡਾ ਹੋਇਆ ਅਸੀਂ ਚਾਰ ਖਾਣਾ ਦੇ ਇੱਕ ਕਮਰੇ ਵਿੱਚ ਪਲੰਗ ਢਾਹੇ ਤੇਰੇ ਸੌਣ ਲਈ ਤਿੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ 51 ਨਾ ਡਾ ਹੋਇਆ ਤੈਨੂੰ ਸਾਰੇ ਮੇਲੇ ਮੋਡਿਆਂ ਉੱਤੇ ਚੁੱਕ ਕੇ ਰਿਹਾ ਦਿਖਾਉਂਦਾ ਮੈਂ ਪਰ ਪਰ ਕੇ ਪਾਣੀ ਖੂਹੀ ਤੋਂ ਤੈਨੂੰ ਮਲ ਤੈਥੋਂ ਭਰ ਕੇ ਨਾ ਮੈਨੂੰ ਟੂਟੀ ਤੋਂ ਪਾਣੀ ਦਾ ਕੱਪ ਫੜਾ ਹੋਇਆ ਤੈਥੋਂ ਪੰਜ ਰੂਮਾਂ ਦੇ ਘਰ ਦੇ ਸਾਡਾ 51 ਨਾ ਨਾ ਹੋਇਆ ਤੈਨੂੰ ਚੜਦਾ ਜਦੋਂ ਬੁਖਾਰ ਕਦੇ ਸਿਰ ਗਿੱਲੀਆਂ ਪੱਟੀਆਂ ਘਰਦੀ ਰਹੀ ਮਾਂ ਪੱਟ ਹੁੰਦਾ ਏ ਦਿਲ ਮੇਰਾ ਮੂੰ ਮੂਰੇ ਹੱਥ ਧਰਦੀ ਰਹੀ ਸਿਰੋਂ ਦਾ ਵੀ ਤਾਂ ਦੁੱਖ ਦਾ ਹੂ ਓਏ ਤੇਥੋਂ ਖਬਰ ਲੈਣ ਵੀ ਨਾ ਆ ਹੋਇਆ ਤੇਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾ ਹੋਇਆ ਉੱਥੇ ਡਾਲਰ ਨਹੀਂ ਰੁਪਈਏ ਸੀ कई ਵਾਰ लगे ਅਮਰੀਕਾ ਤੋਂ ਅਸੀਂ ਪਿੰਡ ਪਾੜੇ ਚੰਗੇ ਸੀ ਦਿਲ ਕਰਦਾ ਏ ਕਿ ਮੁੜ ਜਾਈਏ ਇਸ ਉਮਰ ਕੀ ਦੇ ਤੋਂ ਜਾ ਹੋਇਆ ਤਿੱਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾ ਹੋਇਆ ਤੇਰੇ सारे चाप ਗਾਉਂਦੇ ਰਹੇ ਤੇਥੋਂ ਏਸੀਆਂ ਵਿੱਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਵੰਡਾ ਰਿਆ ਅਸੀਂ ਚਾਰ ਖਣਾ ਦੇ ਇੱਕ ਕਮਰੇ ਵਿੱਚ ਪਲੰਗ ਢਾਹੇ ਤੇਰੇ ਸੋਣ ਲਈ ਤੇਥੋਂ ਪੰਜ ਰੂਮਾਂ ਦੇ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾ ਡਾਹ ਹੋਇਆ